ਉਮਦਾਏ ਪਾਲਾ ਚੱਚਦਾ ਹੋ ਰੱਖੇ ਬੈਲੀਆਂ ਦੇ ਵਿੱਚ ਪੂਰਾ ਦਬਕਾ ਮੁੰਡਾ प्यार ਵਿੱਚ ਤੇਰੇ ਲਈ ਪਿਆਰ ਰੱਖਦਾ ਹੋ ਰੱਖੇ ਬੈਲੀਆਂ ਦੇ ਵਿੱਚ ਪੂਰਾ